ਅਸਲਾਮ ਵਾਲੇਕਮ ਦੋਸਤੋ ਮੈਂ ਤੁਹਾਡਾ ইমরান ਅਲੀ ਤੁਸੀਂ ਦੇਖ ਰਹੇ ਹੋ ইমরান ਅਲੀ ਵਲੌਗਸ ਅੱਛਾ ਦੋਸਤੋ ਅੱਜ ਆਪਣੇ ਬੜੇ ਪਿਆਰੇ ਬੜੇ ਖੂਬਸੂਰਤ ਦੋਸਤ ਆਏ ਸੀ ਤੇ ਅੱਜ ਸਾਡਾ ਪਲਾਨ ਬਣਿਆ ਸੀ ਕਿ ਅੱਜ ਯਾਰ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਮੇਰਾ ਦਿਨ ਇੱਕ ਟੂਬਲ ਤੇ ਜਾਏ ਤੇ ਅਸੀਂ ਅੱਜ ਸਾਰੇ ਦੋਸਤਾਂ ਨੇ ਬਹੁਤ ਇੰਜੋਏ ਕੀਤਾ ਵਾ ਬਹੁਤ ਮਜ਼ਾ ਆਇਆ ਵਾ ਤੇ ਮੈਂ ਚਾਹਣਾ ਸੀ ਕਿ ਯਾਰ ਮੈਂ ਆਪਣੇ ਨਾਜ਼ਰੀਨ ਦੇ ਨਾਲ ਵੀ ਸ਼ੇਅਰ ਕਰਾਂ ਅੱਛਾ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਇਹਨੂੰ ਲਾਈਕ ਕਰੋ ਲਓ ਜੀ ਆਓ ਤੁਹਾਨੂੰ ਲੈ ਕੇ ਜਾਂਦੇ भाई लोग आउट प्रोग्राम मजा ले रहे हैं ਨਵਾਨ ਭਾਈ ਵੀ ਮਾਰੇ ਸਾਥ ਨੇ ਆ ਗਏ ਮਾਰਾ ਮਾਰੇ ਹਾਮਦ ਭਾਈ ਇੱਥੇ ਜਿਹੜਾ ਗੱਲ ਕਰ ਮੈਂ ਗੱਲਾਂ ਕਰ ਮੇਰੇ ਨਾਲ ਇਹ ਹੈ ਮਾਰੇ ਹਾਮਦ ਭਾਈ ਵੀ ਆ ਗਏ ਆਹ ਦੇਖੋ ਸਾਹਿਬ ਆ ਗਏ ਬismillah <laughs> ਜਿਹੜੀ ਪਾਣੀ ਦੀ ਠੰਡਕ ਆ ਰਾਂ ਤੁਸੀਂ ਗਰਮੀਆਂ 'ਚ ਬੈਠੇ ਹੋ ਗਰਮੀ ਲੱਗ ਰਹੀ ਆ ਰਹੇ ਸਾਡੀ ਵੀਡੀਓ ਵੇਖ ਕੇ ਤੁਹਾਡੇ ਲਾਲਦਵਾਲੇ ਠੰਢੀ ਹੋ ਆ ਜਾਂਦੇ ਆ ਦੀ ਚੱਲੇ ਲੋੜ ਠੰਡ ਪੈਣੀ ਹੈ ਜਿਹੜੀ 20 ਸਾਲ ਪੰਦਾ ਦੁਬਈ ਕੰਮ ਕਰਕੇ ਘਰ ਦੇ ਨਾਲ ਬਾਅਦ ਜੋ ਵੇਖ ਕੇ ਪੈਂਦੀ ਆ ਉਹ ਠੰਡ ਪੈਣੀ ਜੀ ਜੀ ਅਗੇ ਆ ਜਾ ਥੋੜਾ ਯਾਰ ਥੋੜਾ ਸਾਰਾ ਫੋਕਸ ਕਰਦੇ ਸਾਹਿਬ ਨਹੀਂ ਉਹ ਜੋ ਟੱਪੇ ਤੇ ਨਹੀਂ ਹੁੰਦੇ ਉਹ ਬੰਦੇ ਨੇ ਚਲੇ ਦੋਕਾਰ ਬਜ਼ਾਨਾ ਦੋਕਾਰ ਬਜ਼ਾਨਾ ਚਿਰਕੇ ਨਾ ਦੇ ਸੁਣੀਏ ਇਦਾਰਾ ਠੰਡੇ ਪਾਣੀ ਨੇ ਕੂਵਲਾ ਦੇ ਏ ਪਾਣੀ ਨੇ ਕੂਵਲਾ ਦੇ ਬਹੁਤ ਠੰਡੇ ਪਾਣੀ ਨੇ ਠੰਡੇ ਪਾਣੀ ਨੇ ਕੂਵਲਾ ਦੇ ਸਨ ਇਹ ਜਗ੍ਹਾ ਨੇ ਛੋਟਾ ਕੋਸ਼ ਬੱਕਰੇ ਦੀ ਪੂਰਨ ਕੈਟਾਗਰੀ ਦੇ ਵਿੱਚੋਂ ਚਾਪਾਂ ਦਾ ਉੱਠਦਾ ਤੇ ਗਰਦਨ ਦਾ ਤੇ ਇਸ ਤੋਂ ਇਲਾਵਾ ਚਿੱਟਾ ਚੌਂਸਾ ਲਿਆਵੇ ਭਾਈ ਜੀ ਪੂਰੀ ਪੇਟੀਆਂ ਦੋ ਉਸ ਦਾ ਵੀ ਅੱਛਾ ਇਹ ਸਕੂਲ ਦਾ ਮਜ਼ਾ ਕੀ ਆ ਕੇ ਦੇ ਵਾਲੇ ਅੱਪਾਂ ਦੇ ਦਰਖਤ ਨੇ ਜਾਗ ਨੂੰ ਲੱਗੇ ਹੋਏ ਨੇ ਔਰ ਜਾਗ ਨੂੰ ਇਹ ਸਪੈਸ਼ਲੀ ਗੱਲ ਇਹ ਆ ਕਿ ਸਿਰਫ ਥੋੜਾ ਇੰਜ ਗੱਜਗਾ ਤੇ ਥੱਲੇ ਰਸ਼ ਪਾਏ ਤਾਂ ਪਿਓਰ ਦੇਸੀ ਜਾਮਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਔਰ ਪੂਰੇ ਹਾਈ ਸਾਹਿਬ ਕਿਹੜਾ ਚੌਂਸਾ ਕਿਹੜੀ ਜ਼ਾਤ ਦਾ ਚੌਂਸਾ ਆਂ ਬਜੀ ਇਹ ਦੇਖ ਲੰਗਰ ਪੱਕਣ ਡਿਆ ਵਾ ਕਿੰਨਾ ਖੁਸ਼ੀ ਆਈ ਸਾਹਿਬ ਤੁਹਾਡੀ ਮਾਹੌਜਾ ਗਾਇਸ ਦੇਸੀ ਮਾਹੌਲ ਤੇ ਅਗਰ ਚਾਹ ਤੁਹਾਨੂੰ ਬੱਕਰਾ ਔਰ ਖਾਸ ਹੀ ਫਿਆਨ ਦਾ ਗੋਸਟ ਜਿਹੜਾ ਔਰ ਜਿਹੜੇ ਸਾਡੇ ਕੋਲ ਸ਼ੈਫ ਨੇ ਨਾ ਜਨੀਓਟ ਪੈਲੈਸ ਦੇ ਮੇਨ ਸ਼ੈਫ ਨੇ ਤੇ ਕੀ ਉਹਨਾਂ ਨੇ ਮਜ਼ੇਦਾਰ ਜੰਗਲ ਜੋ ਮੰਗਲ ला ਦਿੱਤਾ ਹੈ ਕਿ ਨੂਮਾਨ ਭਾਈ ਨੇ ਮਜ਼ਾ ਕਰਾ ਦਿੱਤਾ ਕਿਹਦੇ ਨਾ ਵੈਰੀ ਗੁੱਡ ਨੂਮਾਨ ਮਜ਼ਾ ਹੀ ਆ ਗਿਆ ਭਾਈ ਜ세 ਭਾਈ ਇਹ ਜੀ ਅਲੈਕੁਮ ਸਲਮ ਨਜ਼ੀਮ ਕੰਪਾਨਾ ਨਾ ਪੁੱਛ ਵੇ ਦਿਖਾ ਹਾਏ ਹਾਏ ਹਾਏ ਚਾਪ ਚੱਲੂ ਦਿਖਾ ਗਏ ਵੇ ਹਾਏ ਹਾਏ ਹਾਏ ਹਾਏ ਹਾਏ ਚਾਪ ਚੱਲੂ ਦਿਖਾ ਗਏ ਵੇ ਵਿੱਚ ਹਮਦ ਭਾਈ ਹਾਂ ਹਾਂਜੀ ਹਾ ਹਾ ਇਹ ਚੰਪਾ ਐ ਚੰਪਾ ਖਲੋਦੀ ਐ ਸਰ ਹਾਂਡੀ ਨਜ਼ਰ ਥੋੜੀ ਆ ਹਾ ਹਾ ਹਾ ਹਾ ਓ ਮਾਈ ਗਾਡ ਯਾਰ ਹਾ ਹਾ ਹਾ ਹਾ ਹਾ ਲੋਸ ਲੋਸ ਕਰਦਾ ਹਾ ਹਾ ਲਸ ਲਸ ਗਾ ਸਰ ਦੇਖੋ ਜਰਾ ਕਿੰਨੀ ਗੈਰੀ ਛਾਏ ਤੇ ਉਹ ਟੂ ਵਾਲੇ ਇਹ ਆਪਣੇ ਐਸਨ ਅੱਛਾ ਹਮਦ ਭਾਈ ਦੇਖੋ ਜਿੱਦਾਂ ਦਾ ਸਰੀਲਾ ਗੋਸ਼ਤ ਪੱਕਿਆ ਜਿੱਦਾਂ ਦੀ ਆ ਜਿੱਦਾਂ ਦੇ ਸਰੀਲੇ ਅਸੀਂ ਅੰਬ ਖਾ ਲਏ ਆ ਇਦਾਂ ਦੀ ਸਰੀਲੀ ਇੱਕ ਅੰਤਰਰਾਸਟਾਈ ਜੀ ਜੀ ਮੇਰੇ ਹਿਜਰ ਦੀ ਕੋਈ ਮਿਸਾਲ ਨਹੀਂ ਆਹਾ ਇੱਕ ਤੂੰ ਜੋ ਮੇਰੇ ਨਾਲ ਨਹੀਂ ਹਾਏ ਤੇਰੀ ਖਾ ਤੇਰੇ ਗਲੀਆਂ ਰੁਦੈਂ ਦੁਨੀਆ ਨੂੰ دیਵਾਨਾ ਲੱਬਿਆ ਚਿੜਕੇ ਮਿਲਿਓ ਚਨ ਸਜਣਾ ਮੈਂ ਤੇਰੀ ਜੀਵਨ ਦਾ ਬਹਾਨਾ ਲੱਭਿਆ ਤੂੰ ਨਾ ਵਿਛੜ ਕੇ ਮਿਲਿਓ ਚਨ ਆਹਾ ਆਹਾ ਵਾ ਵਾ ਵਾ ਵਾ ਸਜ਼ਾਰਾ ਜਮਾਨ ਲੱਭਿਆ ਸਾਹਿਬ ਵੀਰ ਬਣਾ ਹਮਦ ਭਾਈ ਦੇ ਨਾਮ ਦੀ ਕਲੈਪ ਕਹਿਣ ਦਾ ਮਤਲਬ ਇਹ ਆ ਕਿ ਅੱਜ ਸਾਰਾ ਕੋਸ਼ਿਸ਼ ਰੀਲਾਵਾ ਪਾਣੀ ਨੇ ਹਾਂ ਹਾਂ ਹਾਂ ਹਵਾ ਤੋਂ ਹਵਾ ਤੋਂ ਪਾਣੀ ਦਿਓ ਇਧਰ ਮਤਲਬ ਇਹ ਆ ਕਿ ਹਰ ਸ਼ਾਇ ਇਹ ਤਸਰੀਲੀ ਇਹ ਬੰਦੇ ਮੰਡੀ ਦੇ ਆ ਔਰ ਮੰਡੀ ਦੇ ਵਿੱਚੋਂ ਸਾਰੀ ਮੰਡੀ ਚੋਂ ਇੱਕ ਬੇਟੀ ਅੰਬ ਦੀ ਗੱਡੀ ਆ ਔਰ ਕਿਹੜੀ ਹੋਏਗੀ ਤੇ ਇਹ ਇਹ ਇਹ ਦੇਖੋ ਕੀ ਨੀਮ ਬਾਈ ਤੂੰ ਮਮਾਏ ਤੈਨੂੰ ਨਾਲ ਲੜੀ ਮਮਾਏ ਤੈਨੂੰ ਨਾਲ ਲੜੀ ਪਲੀਜ਼ ਆ ਨੀ ਉਹ ਬੱਜ ਕਰ ਨੇ ਹਾਂ ਆ ਆ ਆ ਅੱਛਾ ਆ ਖਾਣੇ ਤੇ ਆਹੋ ਪਿੱਪਲਾਂ ਦੀ ਛਾਵੇਂ ਜਦੋਂ ਚਾਂਜਰ ਛਿੰਕਾਈ ਪਰ ਇੱਥੇ ਪਿੱਪਲਾਂ ਦੀ ਛਾਵੇਂ ਨਮਾਨ ਭਾਈ ਨੇ ਆ ਹਾਂਡੀ ਭਗਾਈ ਤੇ ਹਾਂਡੀ ਕੇ ਤੌਬਾ ਤੌਬਾ ਕਰਾਤੀ ਤੂੰ ਜ਼ਾਲਮ ਜ਼ਾਲਮ ਵਾ ਵਾ ਹਮਦભાઈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿੰਦੀ ਰੂਹ ਲੱਗ ਗਈ ਹਾਂਡੀ ਦੇਖ ਕੇ ਆਹ ਉਹ ਮਰੇ ਹਾਂਡੀ ਫਿਰ ਉਧਰ ਦੇਖ ਕੇ ਰੂਹ ਕੀ ਕਹਿੰਦੇ ਹੋਣੀ ਚਾਹੀਦੀ ਸਰ ਇੰਜੋਏ करिए ਐਸੀ ਵੀਡੀਓ ਤੇ ਮੈਂ ਖਾਣਾ ਨਵਾਂ ਥੋੜਾ ਦੇਖੋ ਜੀ ਜੀਰੋ ਠੰਡੀ ਹਵਾ ਦੇ ਥੱਲੇ ਸਾਡੇ ਦੋਸਤ ਬੈਠ ਕੇ ਇਹਨੂੰ ਮੈਂ ਭੇਜੀ ਦੋ ਅੰਦਰ ਪਾਣੀ ਚੱਲ ਰਿਹਾ ਹਾਲ ਕਾਲਾ ਦੇਖੋ ਜੀ ਵਿੱਚ ਪੈਰ ਰੱਖੇ ਇਹਨਾਂ ਨੇ ਬਿਸਮਿਲਲਾਹਿ ਰਹਿਮਾਨ ਰਹਿੀਮ ਆਜੋ ਹਾਂ ਹਾਂ ਹਾਂ ਹਾਂ ਬਾਈ ਤਨ ਪਰ ਅਲੀ ਅਲੀ ਹੁਜਬਾ ਪਰ ਅਲੀ ਅਲੀ ਤਨ ਪਰ ਅਲੀ ਅਲੀ ਹੁਜਬਾ ਪਰ ਅਲੀ ਅਲੀ ਮਰ ਜਾਉਂ ਦੋ ਗਫਨ ਤੇ ਵੀ ਲਿਖਣਾ ਅਲੀ ਯਾਲੀ ਹੱਕ ਹੱਕ ਹੱਕ ਹੱਕ ਅਲੀ ਅਲੀ ਅਲੀ ਮੋਲਾ ਅਲੀ ਅਲੀ ਹੱਕ ਅਲੀ ਅਲੀ अली अली अली मलाई अली अली बगैर ਆ अली मुत्ता नहीं मिलता बगैर हुब्बे अली मुत्ता नहीं मिलता इबादतों का भी हरगिसिला नहीं मिलता खुदा के बंदो सुनो गौर से खुदा की कसम खुदा के बंदो सुनो गौर से खुदा ਜਿਸੇ ਅਲੀ ਨਹੀਂ ਮਿਲਤੇ ਖੁਦਾ ਨਹੀਂ ਮਿਲਦਾ ਸੁਭਾਨ ਅਲੀ ਅਲੀ ਅਲੀ ਮੋਲਾ ਅਲੀ ਅਲੀ ਆਕੇ ਅਲੀ ਅਲੀ ਅਲੀ ਮੋਲਾ ਅਲੀ ਅਲੀ ਹੈ ਮੋਲਾ ਅਲੀ ਹਲੀ ਹੈ ਮੋਲਾ ਅਲੀ ਹਲੀ ਹੈ ਮੋਲਾ ਅਲੀ ਅਲੀ ਹੈ ਮੋਲਾ ਅਲੀ ਹਲੀ <issionths> hey molay ali hari ali ali ali ali hey molay ali hari he hey molay hey molay hey molay ali molay hey molay hey molay ali molay hey molay hey molay ali molay ali molay ali ali ali haq haq haq ali ali ali molay ali karagana jama baka matri jaan iba ga jama baka re re jaan re re matri sagada ali ali ali molay ali ali ali, ali, ali. ali, ali, ali ਮੌਲਾ ਯਾਲੀ ਯਾਲੀ ਯਾਲੀ ਯਾਲੀ ਯਾਲੀ ਯਾਲੀ ਹੈ ਮੌਲਾ ਯਾਲੀ ਯਾਲੀ ਯਾਲੀ ਯਾਲੀ ਯਾਲੀ ਯਾਲੀ ਮੌਲਾ ਯਾਲੀ ਯਾਲੀ ਹੈ ਮੌਲਾ ਯਾਲੀ ਹਾਲੀ ਯਾਲੀ Gama gama tani za gama gama tani za gama gama tani za Ali Ali Ali Maulana <laughs> Ali Ali Haq Ali Ali Ali Maulana Ali Ali Maulana